मिठी मिठी ਲੱਗਦੀ ਆ ਮੈਨੂੰ ਵੀ ਤੇਰੇ ਵੀ ਤਹਾਂ ਸੇ ਜਮਾ ਖੰਡ ਵਰਗੇ ਖਿਆਲ ਬੜੇ ਆਉਂਦੇ ਮੈਨੂੰ ਦਿਨ ਵਿੱਚ ਵੀ ਰਾਤਾਂ ਨੂੰ ਨੇ ਸੁਪਨੇ ਵੀ ਤੰਗ ਕਰਦੇ ਓ ਦੇ ਬਿਨਾ ਸ਼ੁਗਰ ਡਰੋਪ ਹੋ ਜਾਊ ਓ ਦੇ ਬਿਨਾ ਸ਼ੁਗਰ ਡਰੋਪ ਹੋ ਜਾਊ ਤੇਰੇ ਬਿਨਾ ਫਿੱਕੀ ਜਾ ਪਰੂ